ਆਵਾ ਦੇਵ ਦੀਆਂ ਵਿਕੀਦਾਰ ਦਾ ਪਣਾ ਉਹ ਟੱਟਾ ਮੇਰੀ ਸੋਨੇ ਕੰਦੇ ਹਾੜੀ ਵਿਕੇ ਨਾ ਉਹ ਕਿਉਂ ਵੀ ਕਰਨਲ ਸਿਆਂ ਕੀ ਬਣਿਆ ਫਿਰ ਆਰਡੀਨੈਂਸ ਦਾ ਉਮੀਰ ਲੰਗੀ ਤੇਰੀ ਸਰਕਾਰ ਤੋਂ ਡਾਂਗਾ ਖੰਦੇ ਦੀ ਜੇਦੂ ਬਾਦ ਉਹਦੇ ਖਿਲਾਫ ਇੱਕ ਲਫਜ਼ ਵੀ ਬੋਲਿਆ ਨਾ ਹਿਸਾਬ ਲਾ ਲਿਓ ਤੁਸੀਂ ਬਾਈ ਮੈਨੂੰ ਲੱਗਦਾ ਇਹਨੇ ਐ ਨਹੀਂ ਮੰਨਣਾ ਤਾਂ ਤਾਂ ਪਤੰਦਰਾ ਟਾਈਮ ਹੀ ਬਣ ਲਿਆ ਸੱਟੋਂ ਫੇਟੋਂ ਬਚ ਗਿਆ ਜਾਂ ਫਿਰ ਭਈ ਮੈਨੂੰ ਤਾਂ ਐ ਲੱਗਦਾ ਵੀ ਥੋਡੇ ਟੱਬਰ ਨੂੰ ਨਾ ਘੁੱਟ ਖਾਦੇ ਗਿਣਾ ਰੋਟੀ ਨਹੀਂ ਸਵਾ ਲੱਗਦੀ ਥੋੜੀ ਜੀ ਸਿਰਚ ਸੱਟ ਦੋਸਤੋ ਅਗਲੇ ਹfte ਆ ਰਹੇ ਇਸ ਪੂਰੇ ਵੀਡੀਓ ਤੇ ਬੈਲ ਦੇ ਆਈਕਨ ਨੂੰ ਕਰੇ ਤਾਂ ਜੋ ਸਾਡਾ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ